ਬੱਚੇ ਆਏ ਆ ਵੀਡੀਓ ਦੇਖਣ ਪੂਰਾ ਇੰਜੋਏ ਕਰਦੇ ਪਏ ਆ ਤੇ ਇਹਨਾਂ ਵਾਸਤੇ ਕੋਸ਼ਿਸ਼ ਕਰਦੇ ਕਿ ਸੋਹਰੇ ਦੇ ਨਾਲ ਕੋਸ਼ਿਸ਼ ਨਾਲ। ਮਾਲ ਬੇਟੀ ਮਾਤਾ ਜੀ ਹੈਲੋ ਕਰ ਦਿਓ। ਮੈਂ ਮੰਗਣ ਦੇ ਦਿੰਦੇ ਹਾਂ ਤੁਸੀਂ ਫਿਰ हां तू वीडियो बनाओगे ना पक्का हां दोस्तों किमे जी वीडियो कैंट सी जी ओके हां हां तेरी डांस तेरा डांस बहुत कैंट सी है कैंट सी ਹੈਂ ਇਹ ਮੇਰੇ ਪਾਪਾ ਨੇ ਹੈ ਉਹ ਵੀ ਮੇਰੇ ਪਾਪਾ ਨੇ ਇੱਕ ਹੀ ਨੇ ਫੋਟੋਆਂ ਦੋ ਨੇ ਦੱਸ ਦਈ ਦੋ ਦੋ ਪਾਪਾ ਨੇ ਨਹੀਂ ਮੈਨੂੰ ਦੱਸੀ ਉਹ ਉਹ ਵੀ ਪਾਪਾ ਨੇ ਉਹ ਵੀ ਪਾਪਾ ਨੇ ਕਿੰਨੇ ਪਾਪਾ ਹੋਗੇ दो मम्मा ने एक ही मम्मा ने फोटो दो अच्छा हां फिर नानी ममा क्या करो दादी मम्मा क्या करो ठीक है ओके आज <laughs> कैसे करते हैं बाय बाय दो दो, दो। <laughs> ए देखया तू जीवाका मस्ती ਤੇ ਮੇਰੇ ਨੇ ਐਕਚੁਅਲੀ ਲਾਤ ਦੁੱਕਦੀ ਆ ਨਹੀਂ ਤਾਂ ਮੈਂ ਵੀ ਫੁੱਟਬਾਲ ਖੇਡਾਂ ਤੇ ਪਿੱਛੇ ਜੇ ਐਕਸੀਡੈਂਟ ਹੋ ਗਿਆ ਸੀ ਉਹਦੇ ਕਰਕੇ ਉਹ ਬੱਚੇ ਸਪੈਸ਼ਲ ਕਹਿ ਕੇ ਗਏ ਆ ਬੇ ਵੀਡੀਓ ਵੇਖਿਓ ਵੀਡੀਓ ਬਣਾਇਓ ਤੇ ਆਪਾਂ ਜਲਦੇ ਆ ਚਾਹ ਵਗੈਰਾ ਪੀ ਕੇ ਤੇ ਵੀਡੀਓ ਬਣਾਵਾਂਗੇ ਫਿਰ ਉਹ ਵੀਡੀਓ ਤੁਸੀਂ ਜ਼ਰੂਰ ਵੇਖਿਓ ਐਂਡ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਬਾਏ ਬਾਏ ਉਹ ਕਿਆ ਜੱਲਾ ਆਇਆ ਇਹ ਕੋਕੋ ਜਿਹੜਾ ਮਿੱਠਾ ਮਾਰਿਆ ਦਾ ਮੈਂ ਕਿਹਦੇ ਮਾਰਦਾ ਨਹੀਂ ਲੜਾਈ ਕਾਦੀ ਆ ਕੀ ਇਹ ਮੂਤਾ ਮਾਰਿਆ ਕਿਹਦੇ ਮਾਰਿਆ ੱਲੇ ਦੇ ਕਿੱਥੇ ਬੱਸ ਬੱਸ ਬੱਸ ਬੱਸ ਬੱਸ ਕਿਆ ਜੱਲਾ ਹਲੋ ਯਾਰ ਤੂੰ ਤੂੰ ਕਿਸੇ ਦੇ ਮਾਰੇਗਾ ਤੂੰ ਜ਼ੋਰ ਦੀ ਮਾਰਦਾ ਵਾ ਆਰਾਮ ਨਾਲ ਮਾਰ ਮੇਰੇ ਕੋਲ ਵੀਰੇ ਜਦੋਂ ਮੇਰੇ ਕੋਲ ਹੋਊਗਾ ਉਦੋਂ ਦੇਖੋ ਫਿਰ ਆਰਾਮ ਦੀ ਮਾਰ ਚਲੋ ਇੱਕ ਹੀ ਸੀ ਇੱਕ ਹੀ ਸੀ ਚਲੋ हां सारे आ रहे हैं हां मैं भी का नंबर लगा गया स्कूल का फोन कर ना ठीक है मैं करना मुस्कान ਕਿ ਹੋਇਆ ਤੈਨੂੰ ਪਿਆਸ ਲੱਗ ਗਈ ਇੱਧਰ ਪਿਆਸ ਲੱਗ ਗਈ ਉਹ ਖੇਡ ਲਿਆ ਦੋ ਪਲੇਅਰ ਰਹਿ ਗਏ ਤਿੰਨ ਪਲੇਅਰ ਇੱਧਰ ਰਹਿ ਆ ਆ ਕੱਲਾ ਹੀ ਖੇਡਦਾ ਉਹਨਾਂ ਨੂੰ ਖੇਡਣ ਨਹੀਂ ਦਿੰਦਾ ਪਿਆ ਦੋਵਾਂ ਜਣਿਆਂ ਨੂੰ ਤੇ ਮੈਨੂੰ ਇੰਨਾ ਪਤਾ ਪੱਕਾ ਤੂੰ ਕਿਸੇ ਨੇ ਕਾਰ ਦਾ ਜਾਂ ਘਰ ਦਾ ਸ਼ੀਸ਼ਾ ਪੱਕਾ ਭੰਨੇਗਾ ਜਿਵੇਂ ਤੈਨੂੰ ਵੇਖ ਕੇ ਲੱਗਦਾ ਹੋਵੇ ਕਿ ਮੈਂ ਫਿਰ ਹਾਂ ਐ ਥੱਲੇ ਕਰਕੇ ਵਾਲਾ ਖੇਡਣਾ ਐ ਕਰਕੇ ਵਾਲਾ ਉਧਰ ਦੋ ਇਹਨਾਂ ਨੂੰ ਕਿਹੜੇ ਨੂੰ ਪਿਆਸ ਲੱਗਦੀ ਉਹ ਆ ਗਿਆ ਮੇਰੇ ਪਲੇਅਰ ਸਾਹਿਬ ਇਧਰ ਗੱਲ ਤਾਂ ਸੁਣੋ ਇੰਨਾ ਇੰਨਾ ਤੁਸੀਂ ਖੇਡੇ ਨੇ ਜਿੰਨਾ ਪਾਣੀ ਪੀ ਆਏ ਹੋ ਤੁਹਾਨੂੰ ਪਿਆਸ ਜ਼ਿਆਦਾ ਲੱਗਦੀ ਕੰਦਾ ਕੀ ਹੈ ਉਹ ਆ ਸਾਡੇ ਆ ਇਹ ਕਰਕੇ ਖੜੇ ਖੜੇ ਖੜ ਨਹੀਂ ਦੰਦਾ ਬੈਣੇ ਆ ਅੱਗੇ ਰੋਕ ਲੈਂਦਾ ਇਹ ਨਹੀਂ ਅੱਜ ਜੈਂਦੇ ਨਹੀਂ ਹਾਂ ਹਾਂ ਤੇ ਇਧਰ ਆਪਣੇ ਪਲੇਅਰ ਖੜੇ ਹੋਏ ਆ ਇੱਕ ਦੋ ਤਿੰਨ ते आ में <laughs> अच्छा ओडमोस लेंगे अच्छा चलो की हो गया बच्चा दे वास्ते कॉल हो जा ला मंत्र ला ਇਹ ਮੰਤਰ ਨਾਲ ਤੂੰ ਸ਼ੀਸ਼ਾ ਭੰਡੇਗਾ ਕਾਹਦੀ ਕਿਸੇ ਨਾਲ ਪਾਉਂਦੇ ਆ ਬਈ ਹੁਣ ਬਈ ਬਈ ਹੁਣ ਟਿਸ਼ੂਨ ਹੋ ਗਿਆ ਹਾਂ ਛੜ ਗਈ ਜਿੱਤ ਗਿਆ ਵੀਰੇ ਕੈਮਰੇ ਚ ਵੀ ਰਿਕਾਰਡ ਹੋਇਆ ਕਿੰਨੇ ਗੋਲ ਹੋ ਗਿਆ ਹਾਂ ਹਾਂ ਤੇ ਤੂੰ ਤੂੰ चल ਹਾਂ ਠੀਕ ਹੈ ਜਿੱਤ ਗਿਆ ਚੱਲ ਕਰੀ ਨਹੀਂ ਆਉਂਦੀ ਮੈਂ ਕਰਨਾ ਹੀ ਨਹੀਂ ਵਰਤ ਵਸੇਨ ਮਰੀ ਇੱਧਰ ਤੇਰੀ ਤਾਂ ਤੇਰੀ ਤਾਂ ਵਾਰੀ ਨਹੀਂ ਆਉਂਦੀ ਸੂਰੇ ਪਹਿਲਾਂ ਮੈਂ ਵਾਰੀ ਨਹੀਂ ਇਹ ਐਂ चल जा लड़ पे ओए आ गई हो बस बस हो गए पूरे वंडे गए हां वंडे गए चलो नहीं कौन किंदे वाला नहीं नहीं खेल यार तू तो मेन प्लेयर दस ले तू तो मेन प्लेयर है तूंगा तो बाहर बैठा तू तो मेन प्लेयर है यार क्यों नहीं खेलना नहीं मैं मैं कहूंगा बारी आओगी ਤੂੰ ਇੱਧਰ ਜਾਣਾ ਤੂੰ ਇੱਧਰ ਆ ਜਾ ਫਿਰ ਓਏ ਫਿਰ ਤਾਂ ਸਾਡੀ ਦੂਰ ਹੋਊਗੀ ਇਹਨੂੰ ਲਖੜਾ ਲਓ ਯਾਰ ਖੜਾਓ ਕੁਛ ਨਹੀਂ ਹੁੰਦਾ ਚਲੋ ਬਈ ਬਈ ਪਲਾਨ ਪਲਾਨ ਪਲਾਨ ਲਾਓ ਬਈ ਲਾਓ ਸੀਕ੍ਰੇਟ ਪਲਾਨ ਕੈਮਰਾ ਵਿੱਚ ਅਰਨਵ ਸਭ ਤੋਂ ਕਹੈਂ ਡੀ ਗੋਲ ਕੀਪਰ ਪਾਸ-ਪਾਸ ਵਿੱਚ ਜਰ ਪਾਸ-ਪਾਸ ਵਾਲੇ ਕਿ ਲਈ ਮੈਂ ਵੀ ਖੇਡਾਂਗੇ ਬਜਾ ਪਰੇ ਮੋ ਹੁਣ ਹੁਣ ਤੂੰ ਮੇਰੇ ਨਾਲ ਆਏਗੀ ਜੀ ਦਾ ਚਲੋ ਬਾਏ ਬਾਏ ਕਰ